ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਵੀ ਖਬਰ ਤੇ ਮੈਂ ਹਾਂ सुरेंद्र ਸਿੰਘ ਅੱਜ ਅਸੀਂ ਮੌਜੂਦ ਹਾਂ ਪਾਗੜਾ ਨਹਿਰ ਦੇ ਉੱਪਰ ਜਿੱਥੇ ਕਿ ਬਹੁਤ ਹੀ ਮੰਦਭਾਗੀ ਘਾਗ ਖਬਰ ਸਾਹਮਣੇ ਆਈ ਆ ਜਿੱਥੇ ਮੋਟਰਸਾਈਕਲ ਸਵਾਰ ਆਪਣੇ ਹੀ 3000 ਦੋਸਤਾਂ ਨੇ ਇੱਕ ਆਪਣੇ ਦੋਸਤ ਨੂੰ ਪਾਗੜਾ ਨਹਿਰ ਦੇ ਵਿੱਚ ਸਮੇਤ ਮੋਟਰਸਾਈਕਲ ਡਬੋ ਦਿੱਤਾ ਗਿਆ ਤੇ ਉਹਦੇ ਉਸ ਦਰਬ ਦੇ ਵਿੱਚ ਅਸੀਂ ਪਹੁੰਚੇ ਹਾਂ ਜਿੱਥੇ ਗੋਤਾਖੋਰ ਦੀ ਟੀਮ ਵੀ ਪਹੁੰਚੀ ਆ ਸੋ ਗੋਤਾਖੋਰ ਦੀ ਸਾਡੇ ਨਾਲ ਗੋਤਾਖੋਰ ਜਿੰਨੇ ਕਾਫੀ ਦਿਨ ਤੋਂ ਹੜਤਾਲ ਚੱਲ ਰਹੀ ਥੀ ਤੇ ਵਿਚਾਰਾ ਪਰਿਵਾਰ ਸਾਡੇ ਕੋਲ ਆਇਆ ਕਿ ਵੀ ਸਾਡੇ ਨਾਲ ਕੋਈ ਬੱਚਾ ਹੈ ਮਾਰ ਕੇ ਛੱਡਦਾ ਮੋਟਰਸਾਈਕਲ ਦੇ ਨਾਲ ਬੰਨ ਰੱਖਿਆ ਜੀ ਚਲੋ ਵੀ ਸਾਰੇ ਗੋਤਾਖੋਰ ਜਿਹੜੇ ਆਪਣੇ ਇਹ ਜਾਣੇ ਤੋਂ ਨ ਬਬਲੀ ਕੁਮਾਰ ਹੋਰ ਵੀ ਕਾਫੀ ਗੋਤਾਖੋਰ ਸਾਰੇ ਇਕੱਠੇ ਕਿਤੇ ਜੀ ਬੱਬਰ ਤੋਂ ਸਾਰੇ ਗੋਤਾਖੋਰ ਸਾਦੀ ਸੁਦੀ ਇਕੱਠੇ ਕਰਕੇ ਜੀ ਜੀ ਫੈਸਲਾ ਚਲੋ ਵੀ ਇੱਕ ਪਰਿਵਾਰ ਦਾ ਤਾਂ ਆਪਣੀ ਸਟ੍ਰਾਈਕ ਚੱਲ ਰਹੀ ਹੈ ਚੱਲ ਰਹੀ ਕਿਉਂਕਿ ਜਿਹਨੂੰ ਬਾਹਰ ਦੁਖੇ ਕਿਹੜੀ ਪਤਾ ਨਹੀਂ ਪਰ ਅੱਜ 14 ਦਿਨ ਪੂਰੇ ਹੋ ਗਏ ਉਹਨੂੰ ਮਲਦੀਮ ਜੀ ਮਲਦੀਮ ਨੂੰ ਲੈ ਕੇ ਆਏ ਤੇ ਜੀ ਜੀ ਜੀ ਉਹਨੇ ਸ਼ਾਨਦਾਈ ਕੀਤੀ ਮੋਟਰਸਰ ਉਹ ਪੁਲ ਤੇ ਥੋੜੀ ਜਿਹੀ ਉੱਠਲੇ ਤੇ ਪਾਸੇ ਦੱਸਿਆ ਸੀ ਪੂਰੀ ਘਟਨਾ ਕੀ ਦੱਸੀ ਜਾ ਰਹੀ ਹੈ ਜੀ ਇਹ ਨਾ ਕਹਿ ਰਹੇ ਨੇ ਕਿ ਵੀ ਅੱਜ ਤੋਂ 13-14 ਦਿਨ ਪਹਿਲਾਂ ਚਾਰ ਬੰਦੇ ਆਏ تھے ਮੋਟਰਸਾਈਪਲ ਆਪਣਾ ਮੋਟਰਸਾਈਕਲ ਲੈ ਕੇ ਉਰੇ दारू ਪੀਣੇ ਲੱਗੇ ਸੀ ਜੀ ਜੀ ਉਹਨਾਂ ਚੋਂ ਇੱਕ ਬੰਦੇ ਨੂੰ ਤੈਰਨਾ ਆਉਂਦਾ ਸੀ ਉਹ ਬੰਦੇ ਨੇ ਨਹਿਰ ਚ ਛਾਲ ਮਾਰਤੀ ਜੀ ਜਿਹੜਾ ਇੱਕ ਬੰਦਾ ਹੋਰ ਉਹਦੇ ਨਾਲ ਤੇ ਉਹਨੂੰ ਤੈਰਨਾ ਨਹੀਂ ਆਉਂਦੀ ਤੇ ਉਹਨੇ ਸੋਚਿਆ ਵੀ ਇਹ ਮਾਰ ਤਾਂ ਮੈਂ ਵੀ ਮਾਰ ਸਕਦਾ ਤੇ ਉਹਦੇ ਪਿੱਛੇ ਜਿਹੜਾ ਮਲਜਿਮ ਉਹ ਦੱਸ ਰਿਹਾ ਤੁਹਾਨੂੰ ਮੈਂ ਉਹ ਮਲਜਿਮ ਕਹਿ ਰਿਹਾ ਕਿ ਉਹ ਦੂਜੇ ਵਾਲੇ ਬੰਦੇ ਨੇ ਛਾਲ ਮਾਰਦੀ ਪਰ ਜਦੋਂ ਛਾਲ ਮਾਰੀ ਉਹਨੂੰ ਫੜਨ ਵਾਲਾ ਕੋਈ ਨਹੀਂ ਆਪਾਂ ਵੀ ਡਰ ਕੇ ਸਾਰੇ ਦਾਰੂ ਤੇ ਰੱਖੇ ਤੇ ਡਰ ਤੇ ਮਾਰੇ ਸਾਰੇ ਭੱਜਣ ਲੱਗ ਗਏ ਤਾਂ ਫਿਰ ਇੱਕ ਬੰਦਾ ਉਹਨਾਂ ਨੂੰ ਕਹਿਣ ਲੱਗੇ ਆਪਾਂ ਫੜੇ ਜਾਣਗੇ ਜਿਹੜੀ ਮੋਟਰਸਾਈਕਲ ਦੀ ਬਾਹਰ ਖੜੀ ਉਹਨੂੰ ਪਾਣੀ ਦੇ ਅੰਦਰ ਛੱਡ ਦੋ ਸਬੂਤ ਖਤਮ ਕਰੋ ਆਪਣੇ ਆਪਣੇ ਘਰ ਚਲੇ ਜਾ ਜੋ ਹਾਂਜੀ ਜੋ ਤੁਸੀਂ ਪਹੁੰਚੇ ਹੋ ਅੱਜ ਪਾਕੜਾ ਜਾਣੇ ਤੇ ਗੋਤਾ ਖੁਰ ਪਬਲੀ ਹੈ ਜੀ ਉਹਨਾਂ ਦੇ ਹੱਥ ਮੋਟਰਸਾਈਕਲ ਲੱਗ ਗਿਆ ਆਟੋ ਰਿਕਸ਼ਾ ਲੋਕਾਂ ਨੇ ਲੱਭ ਲਿਆ ਜੀ ਮੋਟਰਸਾਈਕਲ ਨੂੰ ਆਪਣੇ ਰਸਾ ਪਾਤਾ ਬਸ ਹੁਣ 5 7 10 ਮਿੰਟ ਚ ਆਪਣੇ ਬੰਦੇ ਸਾਰੇ ਜਿਹੜੀ ਉਹਨਾਂ ਨੂੰ ਖੇਚਣਾ ਸ਼ੁਰੂ ਕਰਦੇ ਜੀ ਠੀਕ ਠੀਕ ਹੈ ਜੀ ਸੋ ਇਹ ਜਿਹੜੀ ਹਲੇ ਬਾੜ ਚੱਲੀ ਹੈ ਜੋ ਬੋਡੀਆਂ ਨੂੰ ਦੀ ਡੈਡਵਾਰਟੀ ਦੀ ਬਾੜ ਹੈ ਹਰਿਆਣਾ ਪੰਜਾਬ ਤੇ ਰਾਜਸਥਾਨ ਨੂੰ ਅਲਰਟ ਕਰਤਾ ਆਪਾਂ ਨੇ 5540 ਗੋਤਾਖੋਰ ਦੀ ਟੀਮ ਹੈ ਜਿਹੜੀ ਉਹਨਾਂ ਨੂੰ ਉੱਪਰ ਲਰਟ ਕਰਤਾ ਭਈ ਕੋਈ ਵੀ ਲਵਾਈ ਡੈਡ ਬੋਡੀ ਮਿਲਦੀ ਹੈ ਜਿਹੜੀ 12 ਤੋਂ 13 ਦਿਨ ਪੁਰਾਣੀ ਹੈ ਹਾਂਜੀ ਉਹ ਸਾਨੂੰ ਸੂਚਿਤ ਕਰਨ ਇਹਨਾਂ ਦੀ ਜਿਹੜੀ ਡੈਡ ਬੋਡੀ ਤੁਹਾਨੂੰ ਕੀ ਲੱਗਦਾ ਅੱਗੇ ਚਲੀ ਜੀ ਅੱਗੇ ਮਿਲੇਗੀ ਜਦਕਰ ਜਿਵੇਂ ਹਰਿਆਣਾ ਜਾਂ ਰਾਜਸਥਾਨ ਮਿਲੇਗੀ ਨੇੜੇ ਪੰਜਾਬ 'ਚ ਨਹੀਂ ਮਿਲਦੀ ਜੀ ਠੀਕ ਹੈ ਜੀ ਸੋ ਇਹ ਸਾਨੂੰ ਸਾਡੇ ਨਾਲ ਗੋਤਾਖੋਰ ਵੀਰ ਜੋ ਦਸਰੇ ਨੇ ਮੋਟਰਸਾਈਕਲ ਦੀ ਪਾਲ ਹੋ ਚੁੱਕੀ ਹੈ ਔਰ ਜੋ ਡੈਡ ਬੋਡੀ ਹੈ ਡੈਡ ਬੋਡੀ ਅੱਗੇ ਜਾ ਚੁੱਕੀ ਹੈ ਸੋ ਆਪਾਂ ਹੋਰ ਵੀਰਾਂ ਨਾਲ ਵੀ ਗੱਲਬਾਤ ਕਰਾਂਗੇ ਦੱਸਿਆ ਜਾ ਰਿਹਾ ਹੈ ਮੋਟਰਸਾਈਕਲ ਦਾ ਜੋ ਸਮੇਤ ਜੋ 4 ਯਾਰਦੋ ਸੀਗੇ ਜੋ ਮੋਟਰਸਾਈਕਲ ਦੇ ਵਿੱਚ ਪਾਗੜਾ ਦੇ ਵਿੱਚ ਗੇਰ ਦਿੱਤਾ ਜੋ ਡੈੱਡ ਬੋਡੀ ਇਹਨਾਂ ਦੀ ਅੱਗੇ ਜਾ ਚੁੱਕੀ ਹੈ ਸੋ ਉਹਨਾਂ ਸਾਡੇ ਪਰਿਵਾਰਕ ਮੈਂਬਰ ਉਹਨਾਂ ਦੇ ਫਾਦਰ ਸਾਹਿਬ ਨਾਲ ਨੇ ਤੇ ਕੀ ਨਾਮ ਹੈ ਤੁਹਾਡਾ ਜੀ ਤੇਜਪਾਲ ਤੇਜਪਾਲ ਜੀ ਸੋ ਕੀ ਘਟਨਾ ਸਰ ਇਹ ਜੀ ਮਜੇ ਸ਼ਾਮ ਨੂੰ 7 ਵਜੇ ਮਿਲਿਆ ਤਾਂ ਮੈਂ ਕੰਮ ਤੋਂ ਆਇਆ ਜੀ ਜੀ ਤੋ ਇਹ ਇਸੇ ਨਾਰਤਾ ਗੁੱਲਾ ਕੋ ਨਾਲ ਕਰਦਾ ਆਪਣੀ ਮੋਟਰਸਾਈਕਲ ਲੈ ਕੇ ਜੀ 12:00 5:00 ਮੈਂ ਬੋਲੇ 10 15 ਮਿੰਟ ਮੈਂ ਆ ਰਿਹਾ ਕੰਮ ਹੈ ਕੁਝ ਗਰ ਜਲਦੀ ਆ ਕਿਸ ਕਿਹੜੀ ਤਰੀਕ ਦੀ ਗੱਲ ਹੈ ਜੀ 12 ਤਾਰੀਖ ਦੀ ਗੱਲ ਹੈ ਜੀ ਜੀ ਹਾਂ ਫੇ ਮੁੜ ਕੇ ਘਰ ਨਹੀਂ ਆਇਆ ਜੀ ਸੁਬਹਿ ਰਿਕ ਜੋ ਗੁੱਲੇ ਕੇ ਗਏ ਭਾਈ ਉਹ ਕਾ ਹੈ ਜੀ ਕੱਲਾ ਮਾਰਤਾ ਐਕਸੀਡੈਂਟ ਹੈ ਡੈਂਟ ਹੋ ਗਿਆ ਜੀ ਕਿਹੜਾ ਪਿੰਡ ਸਾਹਿਬ ਕਕਰਾਲਾ ਮਮਾ ਜੀ ਨੇ ਜੀ ਦੇ ਜੀ ਜਿਵੇਂ ਜਾ ਕੇ ਮਿਲੇ ਜੋ ਜੋ ਜੋ ਇਹਨਾਂ ਦੇ ਨਾਲ ਤੁਹਾਡੇ ਬੇਟੇ ਨਾਲ ਯਾਰ ਦੋਸਤ ਸੀਗੇ ਫਰੈਂਡ ਸੀ ਉਹਨਾਂ ਦਾ ਕੀ ਕਹਿਣਾ ਜੀ ਇਹ ਪਿੰਡ ਪਤਾ ਕਾ ਪਿੰਡ ਵੀ ਢੂੰਢ ਜੀ ਸਾਰਾ ਕੋਮਨ ਨਹੀਂ ਪਤਾ ਕਿ ਕਹਾਂ ਗਏ ਕਹਾਂ ਨਹੀਂ ਬਾਅਦ ਵਿੱਚ ਸ਼ਾਂਤ ਵਿੱਚ ਬੈਠ ਕੇ ਜੀ ਪੁਲਿਸ ਨੂੰ ਰਿਪੋਰਟ ਕਰੀ ਹਾਂਜੀ ਪੁਲਿਸ ਵਾਲੇ ਖੋਲਦੇ ਨੂੰ ਕੋਈ ਸ਼ਾਂਤੀ ਤਰੋ ਸਭ ਹੋ ਜਾ ਹਾਂਜੀ ਇੱਕੋ ਕਰੀ ਜੀ ਜੋ ਵੀ ਕਰਿਆ ਹੋਗਾ ਕਹਿਣਾ ਕਹਿਣਾ ਜੋ ਮੋਲਜਮ ਨੇ ਜੋ ਬੱਚੇ ਨੇ ਜੋ ਹਾਂਜੀ ਅੰਜ ਬੜਕ ਹੈ ਹੈ ਮੋਟਰਸਾਈਕਲ ਫੈਂਕ ਦਿੱ ਜੀ ਬਾਅਦ ਮੈਨੂੰ ਕੋ ਬਹੁਤ ਖਰਾਬ ਇਹ ਪਤਾ ਨਹੀਂ ਮਾਰ ਕੇ ਕਿ ਕੈਸੇ ਕੀ ਕਿੰਨੀ उमर ਕਿੰਨੀ ਜੱਸੀ ਆ ਰਹੀ ਹੈ ਤੁਹਾਡੇ ਬੱਚੇ 27 ਸਾਲ ਹੈ ਜੀ 27 ਸਾਲ ਹੈ ਹਾਂ ਜੀ जी ਬਾਲਿੰਗ ਨੇ ਜੀ ਬੱਚੇ ਦੇਖੋ ਇਸ जी ਸਾਦੀ ਸੁਦਾਇ ਜੀ ਜੀ ਜੀ ਉਸ ਕੀ ਕੋਕੂ ਜੀ ਪੰਜਵਾਂ ਮਿਲਣਾ ਲੱਗੇਗਾ ਅੱਛਾ ਮੈਰੀ ਹੋ ਜੀ ਕਿਤੋਂ ਮਾਪਾ ਬਈ ਜੀ ਉਸ ਕੇ ਸਾਰੇ ਜੀ ਰਿਤੇ ਜੀ ਹਮ ਤੱਕ ਅੱਛਾ ਜੀ ਹਾਂ ਜੀ ਸੋ ਤੁਸੀਂ ਕਮੇਟਰੀ ਮੰਗ ਮੰਗ ਆਸ ਕੀ ਮੰਗ ਲੈਣੇ ਬਸ ਇਨਸਾਫ ਹੋ ਜਾਏਗਾ ਬੰਮਾਰ ਜੀ ਗੈਂ ਜੀ ਇਨਸਾਫ ਹੋਣਾ ਚਾਹੀਦਾ ਸੱਚਾ ਇਨਸਾਫ ਹੋਣਾ ਚਾਹੀਦਾ ਜੀ ਕਿਉਂ ਤੇ ਦੋਸਤ ਮੈਂ ਸਾਫ ਸੀ ਅੱਛਾ ਜੀ 100 250 ਹੋਰ ਵੀ ਇਹਨਾਂ ਦੇ ਨਾਮ ਦੇ ਹੋ ਤਰੀਕ ਨੂੰ ਇਹ ਨਿਕਲੇ ਆ ਮੁੰਡਾ ਦੱਸਦੇ ਨੇ ਜਿਹੜੇ ਮੁਲਜ਼ਮ ਨੇ ਉਹ ਦੱਸਦੇ ਵੀ ਅਸੀਂ ਸ਼ਰਾਬ ਪੀਣ ਨਿਕਲੇ ਸੀ ਜੀ ਸ਼ਰਾਬ ਨੰਬਰ ਫਾਰਟ ਦਾ ਪਹਿਲਾ ਸ਼ਰਾਬ ਕੀਤੀ ਇਹਨਾਂ ਨੇ ਜੀ ਇਹ ਭਾਵਦੇ ਦੇ ਆਏ ਤੇ ਅਨੂਜ ਨਾਲ ਸੀਗਾ ਇਹਨਾਂ ਦੇ ਅਨੂਜ ਕੋਣ ਆ ਜੀ ਇਹ ਅਨੂਜ ਲੜਕਾ ਜਿੰਨੇ ਆ ਤੇ ਇਹ ਕਹਿੰਦੇ ਨੇ ਛਾਲ ਮਾਰੀ ਹੈ ਜੀ ਇੱਕ ਨੇ ਮੁੰਡੇ ਮਾਰੀ ਹੈ ਇੱਕ ਦਾ ਨਿਕਲਿਆ ਇਹ ਅਨੂਜ ਰਹਿ ਗਿਆ ਫਿਰ ਅਨੂਜ ਨੂੰ ਕਿਵੇਂ ਦੂਜੇ ਨੂੰ ਕਿਵੇਂ ਕੱਢ ਲੈਣਗੇ ਇੱਕ ਮੁੰਡਾ ਕੀ ਨਾਮ ਉਹਦਾ ਕੁਨਾਲ ਜੀ ਕੁਨਾਲ ਉਹ ਸਾਢੇ 9 ਵਜੇ ਰਾਤ ਨੂੰ ਕਹਿੰਦੇ ਉਹ ਤਾਂ ਭਾਖੜੀ ਜੀ ਕੱਢ ਲਿਆ ਇਹ ਰੁਕ ਗਿਆ ਦੇਖੋ ਮਨ 11 ਵਜੇ ਬੰਦ ਹੋਇਆ ਤੇ ਫੋਨ ਇਹਨਾਂ ਦਾ 11 ਵਜੇ ਬੰਦ ਹੋਇਆ ਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਇਹਨਾਂ ਦੇ ਗਰੀਬਾਂ ਲਈ ਹੋਰ ਪਰਿਵਾਰਿਕ ਮੈਂਬਰ ਤੋਂ ਮਾਨ ਨਾ ਬੰਦੀ ਕਾਰਵਾਈ ਹੋ ਕੀਤੀ ਜਾਵੇ ਠੀਕ ਹੈ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਤੁਹਾਡੇ ਤੁਹਾਡੇ ਪ੍ਰਸ਼ਾਸਨ ਸਹਾਇਤਾ ਕਰ ਰਿਹਾ ਜੀ ਪ੍ਰਸ਼ਾਸਨ ਦਾ ਪੂਰੀ ਮਦਦ ਕਰ ਰਹੀ ਜੀ ਪੁਲਿਸ ਵਾਲੇ ਸਾਡੇ ਨਾਲ ਹੈ ਜੀ ਜੀ ਐਸਪੀ ਟੀਐਸਪੀ ਐਸਐਸਪੀ ਸਾਹਿਬ ਸਾਰਿਆਂ ਨਾਲ ਮਿਲ ਕੇ ਮਤਲਬ ਇੱਥੇ ਦਾ ਕਤਾਬ ਮਤਲਬ ਸਾਨੂੰ ਇਹ ਮੋਟਰਸਾਈਕਲ ਮਿਲਿਆ ਅੱਗੇ ਆਸ ਹੈਗੀ ਹੈ ਸਾਨੂੰ ਵੀ ਸ਼ਾਇਦ ਇੱਥੇ ਆਪਣੇ ਹਾਸਿਲ ਨਹੀਂ ਸੋ ਇਹ ਸਾਡੇ ਨਾਲ ਪਰਿਵਾਰਿਕ ਮੈਂਬਰ ਜੋ ਜਿਨ੍ਹਾਂ ਨੇ ਘਟਨਾ ਦੇ ਬਾਰੇ ਦੱਸਿਆ ਸਾਡੀ ਜਾਨ ਸੋ ਸਾਡੇ ਨਾਲ ਗੋਤਾਖੋਰ ਭਰਾ ਜੋ ਹਰਿਆਣਾ ਤੋਂ ਟੀਮ ਆਈ ਹੋਈ ਹੈ ਸਾਡੇ ਨਾਲ ਉਹ ਵੀ ਮੌਜੂਦ ਆ ਉਹਨਾਂ ਨੂੰ ਵੀ ਘਟਨਾ ਬਾਰੇ ਪੁੱਛਾਂਗੇ ਜੋ ਸੋ ਕੀ ਕਹਿਣਾ ਸਰ ਤੁਸੀਂ ਜੋ ਇੱਥੇ ਪਾਗਲਾ ਨਹਿਰ ਦੇ ਵਿੱਚ ਪਹੁੰਚੇ ਹੋ ਕੀ ਕਹਿਣਾ ਸਰ ਜਿ세 ਹੀ हम वहां के रहने वाले हैं जैसे ही आसू मलिक का हमारे पास फोन आया कि ऐसे मोटरसाइकिल से कोई चार बंदे इधर नहर के ऊपर आए हुए थे उन्होंने एक बंदा नहर के अंदर डाल रखे मोटरसाइकिल के बांध के और आप लोगों को आना जरूरी है तो हम उनके आदेश के अनुसार ही यहां पर आए हुए हैं और यहां आने के बाद ही हमने जैसी घटना के बारे में पता चला परिवार के परिवारजनों के बारे में पता चला तो हमें भी बड़ा थोड़ा सा दुख महसूस हुआ ऐसी घटना और जैसे ही हमें गोताखोर हमारे ये बबली कुमार जी हैं जिन्होंने सबको ही सिलेंडर लगाना सिखाया है ये सबके उस्ताद हैं आते ही इन्होंने यहां पर कड़ी मेहनत और मकसद के बाद इन्होंने ही सबसे पहले मोटरसाइकिल को अंदर खोज निकाला है और रस्सी बांध रखी है अभी देखते हैं 5-7 मिनट के बाद मोटरसाइकिल को बाहर निकालेंगे और परिवार वालों को सौंप देंगे सो की लगता है बबली जी थानू जो जो मोटरसाइकिल लग गया जो डेड ਨਹੀਂ ਸਰ ਜੀ ਆਹਾਂ ਪਾਣੀ ਦੀ ਧਾਰ ਬਹੁਤ ਤੇਜ਼ ਹੈ ਡੈਡ ਬੋਡੀ ਆਨੇ اٹਕੇ ਡੈਡ ਬੋਡੀ ਹਰਿਆਣਾ ਮੇ ਜਾ ਕੇ ਮਿਲੇਗੀ ਇਨਕੀ ਡੈਡ ਬੋਡੀ ਮਿਲ ਜਾਏਗੀ ਡੈਡ ਬੋਡੀ ਡੂੰਡ ਦੇਂਗੇ ਹਮ ਜੋ ਤੁਹਾਡੀ ਜੋ ਬੋਡੀ ਬੰਦੇ ਬੈਠੇ ਹੋਏ ਹੈ ਹੈ ਪ੍ਰਤਿਕ ਜਿੰਨੇ ਵੀ ਹੈਡ ਹੈ ਪ੍ਰਤਿਕ ਸਾਹਮਣੇ ہمارے ਗੋਤਾਖੋਰ ਬਿਠਾ ਰੱਖੇ ਹਨ ਜੀ ਔਰ ਜਿਸੇ ਡੈਡ ਬਡੀ ਕੋਈ ਵੀ ਆਤੀ ਹੈ ਜਾਂ ਕੋਈ ਜਾਣ ਪਛਾਣ ਕੇ ਜਾਂ ਕਿਸੇ ਅਣਜਾਣ ਕੀ ਨਿਕਾਲ ਕੇ ਉਸकी شناخت ਹਰਿਆਣਾ ਤੋਂ ਗੋਤਾਖੋਰ ਵੀਰ ਜੋ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਸੋ ਇਸ ਤਰ੍ਹਾਂ ਦੇ ਰਿਸਕਿਊ ਆਪਰੇਸ਼ਨ ਨੂੰ ਅੰਜਾਮ ਦੇ ਉੱਪਰ ਪਹੁੰਚੀ ਹੈ ਸੋ ਤਿਆਰੀ ਕਰਨ ਤੱਕ ਨੇ ਜੋ ਮੋਟਰਸਾਈਕਲ ਗਿਰਿਆ ਔਰ ਡੈੱਡਬੋਰਡ ਦੀ ਵੀ ਭਾਲ ਕਰਨਗੇ ਸੋ ਤਸਵੀਰਾਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਟੀਵੀ ਖਬਰ ਚੈਨਲ ਦੇ ਉੱਪਰ ਸੋ ਗੋਤਾਖੋਰਾਂ ਵੀਰਾਂ ਦੀ ਟੀਮ ਜਦੋਂ ਜਾ ਤਹਿਤ ਸੋ ਸੋ ਜੋ ਗੋਤਾਖੋਰ ਟੀਮ ਭਰਾਵਾਂ ਦੀ ਟੀਮ ਜੋ ਪਗੜਾ ਨਹਿਰ ਦੇ ਹਾਂ ਜੋ ਉਤਰਨ ਦੀ ਕੋਸ਼ਿਸ਼ ਕਰ ਰਹੇ ਨੇ ਜੋ ਮੋਟਰਸਾਈਕਲ ਦਾ ਡੈੱਡ ਬੋਡੀ ਹੈ ਉਹ ਦੇਖ ਰਹੇ ਨੇ ਮੋਟਰਸਾਈਕਲ ਤਾਂ ਸੋ ਜੋ ਗੋਤਾਖੋਰ ਵੀਰਾਂ ਨੂੰ ਮਿਲ ਚੁੱਕਿਆ ਸੋ ਨੀਚੇ ਪਾਖੜਾ ਨਹਿਰ ਦੇ ਵਿੱਚ ਉਤਰਨ ਦੀ ਕੋਸ਼ਿਸ਼ ਕਰ ਰਹੇ ਨੇ ਸੋ ਸਾਡੇ ਨਾਲ ਪ੍ਰਸ਼ਾਸਨ ਅਧਿਕਾਰੀ ਵੀ ਪਹੁੰਚ ਚੁੱਕੇ ਹਨ ਪਾਖੜਾ ਨਹਿਰ ਦੇ ਉੱਪਰ ਇਹ ਤਸਵੀਰਾਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਾਖੜਾ ਦੇ ਧੰਮੋ ਮਾਜਰਾ ਦੇ ਨਜ਼ਦੀਕ ਪੁਲ ਦੀਆਂ ਜਿੱਥੇ चार 4 ਯਾਰ ਦੋਸਤਾਂ ਵੱਲੋਂ ਦੇਰ ਰਾਤ 9:30 ਵਜੇ ਦੀ ਖਬਰ ਸੋ ਸੋ ਗੋਤਾਖੋਰਾਂ ਦੀ ਟੀਮ ਜੋ ਪਾਗੜਾ ਨਹਿਰ ਦੇ ਵਿੱਚ ਉਤਰ ਚੁੱਕੀ ਆ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸੋ ਦੂਸਰੀ ਸਾਈਡ ਤੋਂ ਤੁਹਾਨੂੰ ਤਸਵੀਰਾਂ ਦਿਖਾ ਸਕਦੇ ਆ ਦੂਸਰੀ ਸਾਈਡ ਵੀ ਗੋਤਾਖੋਰ ਵੀਰ ਜੋ ਰਸੇ ਨਾਲ ਜੋ ਮੋਟਰਸਾਈਕਲ ਬੰਨ ਚੁੱਕੇ ਹਨ ਸੋ ਮੋਟਰਸਾਈਕਲ ਕੱਢਣ ਦੀ ਕੋਸ਼ਿਸ਼ ਕੀਤੀ ਸੋ ਮੇਰੇ ਸਹਿਯੋਗੀ ਵੀਰ ਸੋ ਜਿੰਮੀ ਮਾਨ ਜੀ ਸੋ ਜੋ ਕੈਮਰੇ ਤੇ ਸਾਥ ਦੇ ਰਹੇ ਨੇ ਸੋ ਇਹ ਤਸਵੀਰਾਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪਟਿਆਲਾ ਦੇ ਪਾਗੜਾ ਨਹਿਰ ਦੀਆਂ ਨਜ਼ਦੀਕ ਤੰਮੋ ਮਾਇਰਾ ਪਿੰਡ ਜਿੱਥੇ ਇੱਕ ਮੋਟਰਸਾਈਕਲ ਦੇ ਉੱਪਰ ਚਾਰ ਦੋਸਤ ਦੇਰ ਰਾਤ 9:30 ਵਜੇ ਦੀ ਦੁਰਘਟਨਾ ਦੱਸੀ ਜਾ ਰਹੀ ਹੈ ਸੋ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਪੰਜਾਬ ਟੀਵੀ ਖਬਰ ਚੈਨਲ ਦੇ ਉੱਪਰ ਸੋ ਸੋ ਗੋਤਾਖੋਰਬੀਰ ਜੋ ਨੀਚੇ ਆਕਸੀਜਨ ਸਿਲੰਡਰ ਲਗਾ ਕੇ ਪਹੁੰਚੇ ਨੇ ਸੋ ਮੋਟਰਸਾਈਕਲ ਨੂੰ ਕੱਢਣ ਦੀ ਕੋਸ਼ਿਸ਼ ਕੀਤੀ जा रही है ਹੋਰ ਭਾਈ जी ਠੀਕ ਠਾਕ ਜੀ कमूल नशे के अंदर पूरे धुतदेव वाले दूसरे वाले लड़के तो वो जो बेचारा एक लड़का था वो पानी के अंदर डूब गया फिर उसके बाद वो जब डरने लगे उन्होंने क्या करा उसको पता था कि हम लड़का अंदर पानी के अंदर डूब गया कर वो लड़के को हम बचाएं या कुछ करें उससे पहले वो वहां से उन्होंने भागने की सोची पर उनमें से एक लड़का बोला कि भागो मत ये जो बाइक खड़ी है ये भी सबूत के तौर पे जो है बाहर खड़ी है हम पकड़े जाएंगे बाइक को अंदर घेर दो ताकि किसी को पता ही ना चले कि वो लड़का यहां पे मर गया तो बाइक उसकी यहां पे फेंक चले गए थे और हमारी कुछ दिनों से गोताखोर की जो स्ट्राइक चल रही थी उसको देखते हुए हमने काम बंद कर रखा था लेकिन परिवार के बेचारा जो उसका पिता जी है गांव के लोग है बागपत के रहने वाले उत्तर प्रदेश जिले से वो हमारे पास हमारे दफ्तर के अंदर आए उन्होंने आकर हमसे रिक्वेस्ट करी तुम अपनी हड़ताल जारी हम ये नहीं कहते पर फिलहाल हमारी मदद कर दो हम 12 दिन से परेशान हैं कोई भी गोताखोर काम नहीं कर रहा और हम बहुत दुखी हैं तो उसको देखते हुए इंसानियत को देखते हुए हमने उनका काम करा उनकी बाइक ढूंढ दी है रह गई अब उनकी बॉडी उम्मीद है रब की दुआ से हमारे जो गोताखोर बबलू कुमार जाने से हैं सादिक अंसारी है बब्बर है ओम प्रकाश है काफी गोताखोर जो हमारे सीनियर काम कर रहे हैं इस काम के अंदर लगे हुए हैं वो गोताखोर कल जाएंगे लंबे रूटों के ऊपर कल उम्मीद है कल शाम को 5 6 बजे तक डेड बॉडी हम ढूंढ के दे देंगे अभी क्या यहां पे बाइक मिल बाइक का नंबर हमने देख लिया जो नंबर हमारा कंफर्म करता 1786 नंबर वही 1786 सॉरी 17 17 वो नंबर बाइक का वही है क्लियर पीवी 11 डब्ल्यू 1797 वो नंबर हमने चेक कर लिया पहचान है अभी बाकी आप आपके सामने 5 मिनट के बाइक बाहर निकल जाएगी जो हमारा साधक गोताखोर है वो अंदर गया हुआ है वो बाइक को बांध रहा है अभी आपके सामने बाइक बाहर आ जाएगी उससे ये क्लियर हो जाएगा कि बंदा नहर के अंदर है सो ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜੋ गोताखोर वीर नीचे गया ਸੀਗਾ ਸੋ ਇਹ ਤਸਵੀਰਾਂ ਤੁਸੀਂ ਦੇਖ वीर ਮੋਟਰਸਾਈਕਲ ਸੋ ਜੋ ਗੋਤਾਖੋਰ ਵੀਰ 85 ਗਾ નીચે ਸੋ ਮੋਟਰਸਾਈਕਲ ਨੂੰ ਰੱਸਾ ਔਰ ਜੋ ਸੇਫਟੀ ਇਹਨਾਂ ਦੀ ਸੇਫਟੀ ਇਹਨਾਂ ਦੀ ਹੁੰਦੀ ਹੈ ਸੋ ਬਾਦ ਕੇ ਆਏ ਨੇ ਹੁਣ ਮੋਟਰਸਾਈਕਲ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਹ ਰਸੇ ਨਾਲ ਤਸਵੀਰਾਂ ਤੁਹਾਨੂੰ ਦਿਖਾ ਸਕਦੇ ਹਾਂ ਪਾਗੜਾ ਨਹਿਰ ਦੇ ਮੋਟਰਸਾਈਕਲ ਨੂੰ ਰੱਸਾ ਲਗਾ ਕੇ ਸੋ ਬਾਹਰ نکالਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਪਾਕੜਾ ਨਹਿਰ ਦੇ ਉੱਪਰ ਜੋ ਮੋਟਰਸਾਈਕਲ ਨੀਚੇ ਗਿਰ ਗਿਆ ਸੀਗਾ ਸੋ ਉਸ ਨੂੰ ਗੋਤਾਖੋਰ ਵੀਰਾਂ ਨੇ ਆਪਣੀ ਜਦੋਜਾ ਤਹਿਤ ਮਿਹਨਤ ਦੇ ਸਦਕੇ ਸੋ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੋਟਰਸਾਈਕਲ ਨੂੰ ਰਸਾ ਪਾ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਜੋ ਪਟਿਆਲਾ ਦੀ ਪਾਕੜਾ ਨਹਿਰ ਦੇ ਉੱਪਰ ਅਸੀਂ ਮੌਜੂਦ ਹਾਂ ਨੇੜੇ ਧਮੋ ਮਾਜਰਾਪੁਰ ਤੋ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਗੋਤਾਖੋਰ ਵੀ ਸੋ ਪਿੰਡ ਦੇ ਨਾਲ ਨਜ਼ਦੀਕੀ ਸਹਾਇਕ ਜੋ ਮਿਹਨਤ ਆਪਣੀ ਮਿਹਨਤ ਦੇ ਸਦਕਾ ਸੋ ਮੋਟਰਸਾਈਕਲ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਘਟਨਾ ਪਰ ਅਜੇ 10-12 ਦਿਨ ਪਹਿਲਾਂ ਕੋਈ ਲੜਕਾ ਗਾਇਬ ਹੋ ਗਿਆ ਤੇ ਉਹੀ ਅੱਜ ਸਰਚ ਕਰਾ ਰਹੇ ਆ ਨਾ ਰਿਸਰਚ ਕਰਾ ਕੇ ਸਾਨੂੰ ਪਤਾ ਲੱਗਿਆ ਵੀ ਮੋਰਸਲ ਅੰਦਰ ਕਰ ਰਹੇ ਹਾਂ ਸਾਰੇ ਸਾਨੂੰ ਤੁਹਾਨੂੰ ਕੀ ਕੀ ਕਰਨ ਵਾਸਤੇ ਆਏ ਨਹੀਂ ਉਹ ਹਜੇ ਇਨਵੈਸਟੀਗੇਸ਼ਨ ਜਾਰੀ ਹੈ ਕਰਨ ਤੋਂ ਬਾਅਦ ਹੀ ਦੱਸਿਆ ਜਾਵੇਗਾ आ, किस तरह ਦੀ ਕਾਰਵਾਈ ਹੋਏਗੀ ਸਰ ਜੋ ਜੋ ਨਾਲ ਚਾਰ ਚਾਰ ਜੋ ਬੰਦੀ ਕਾਰਵਾਈ ਉਹ ਕੀਤੀ ਜਾਵੇਗੀ ਜੀ ਠੀਕ ਥੈਂਕ ਯੂ ਜੀ ਸੋ ਸਾਡੇ ਨਾਲ ਪ੍ਰਸ਼ਾਸਕ ਅਧਿਕਾਰੀ ਇਨਸਪੈਕਟਰ ਵਿਜੇਪਾਲ ਜੀ ਥਾਣਾ ਮਾਲਟਾਉਨ ਮੌਜੂਦ ਹਨ ਸੋ ਤੁਸੀਂ ਦੇਖ ਸਕਦੇ ਹੋ ਰਸੇ ਪਾ ਕੇ ਮੋਟਰਸਾਈਕਲ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲਾਈਵ ਤਸਵੀਰਾਂ ਤੁਸੀਂ ਪੰਜਾਬ ਟੀਵੀ ਖਬਰ ਦੇ ਉੱਪਰ ਦੇਖ ਰਹੇ ਹੋ ਜੋ ਰਾਤ ਦੇਰ ਰਾਤ 9:30 ਵਜੇ ਦੀ ਇਹ ਘਟਨਾ ਜੋ 3 4012 ਦੱਸੇ ਜਾ ਰਹੇ ਹਨ ਨਾਲ ਮੌਜੂਦ ਸਨ 9:30 ਵਜੇ ਦੀ ਦੁਰਘਟਨਾ ਸੋ ਮੋਟਰਸਾਈਕਲ ਬਾਹਰ ਕੱਢ ਦਿੱਤਾ ਗਿਆ ਹੈ ਸੋ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਸੀਡੀ 100 ਸੀਡੀ 100 ਮੋਟਰਸਾਈਕਲ ਹੈ ਸੋ ਗੋਤਾਖੋਰ ਵੀਰ ਆਪਣੀ ਮਿਹਨ ਦੇ ਸਦਕੇ ਜੋ ਇਸ ਮੋਟਰਸਾਈਕਲ ਨੂੰ ਬਾਹਰ ਕਢ ਲਿੱਤਾ ਗਿਆ ਪਾਖੜਾ ਨਹਿਰ ਦੀ ਇਹ ਤਸਵੀਰਾਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪੰਜਾਬ ਟੀਵੀ ਖਬਰ ਦੇ ਉੱਪਰ ਸੋ ਮੋਟਰਸਾਈਕਲ ਬਾਹਰ ਕਢ ਲਿੱਤਾ ਗਿਆ ਹੈ ਸੋ ਸਾਡੇ ਨਾਲ ਮੌਜੂਦ ਨੇ ਅਪਨ ਸਸ਼ਕਤ ਅਧਿਕਾਰੀ ਵੀ ਮੌਜੂਦ ਨੇ ਮੌਕੇ ਦੀਆਂ ਤਸਵੀਰਾਂ ਤੁਸੀਂ ਲਾਈਵ ਤਸਵੀਰਾਂ ਦੇਖ सिटी 100 मोटरसाइकिल है पीवी 11 जेड 1797 मोटरसाइकिल ਦਾ ਨੰਬਰ ਦੱਸਿਆ ਜਾ ਰਿਹਾ ਹੈ ਸੋ ਪ੍ਰਸ਼ਾਸਕ ਅਧਿਕਾਰੀ ਵੀ ਮੌਜੂਦ ਨੇ ਮੌਕੇ ਦੀ ਮੌਕੇ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਮੋਟਰਸਾਈਕਲ ਦਾ ਨੰਬਰ ਮੇਰੇ ਸਹਿਯੋਗੀ ਵੀਰ ਨੂੰ ਕਵਾਂਗਾ ਮੋਟਰਸਾਈਕਲ ਦਾ ਨੰਬਰ ਵੀ ਨਾਲ ਦਿਖਾ ਦਿੱਤਾ ਜਾਵੇ ਮੋਟਰਸਾਈਕਲ ਦਾ ਨੰਬਰ ਦਿਖਾ ਦਿੱਤਾ ਜਾਵੇ ਵੀਰ ਨੂੰ ਕਵਾਂਗਾ ਮੋਟਰਸਾਈਕਲ ਦੀ ਜੀ ਮੋਟਰਸਾਈਕਲ ਪੀਵੀ11ਸੀਜ਼ਡ 1797 ਨੰਬਰ ਦੱਸਿਆ ਜਾ ਰਿਹਾ ਸੋ ਗੋਤਾਖੋਰ ਵੀਰਾਂ ਵੱਲੋਂ ਇਹ ਮੋਟਰਸਾਈਕਲ ਆਪਣੀ ਮਿਹਨਤ ਸਦਕਾ ਜੋ ਮੋਟਰਸਾਈਕਲ ਪਾਖੜਾ ਨਹਿਰ ਦੇ ਵਿੱਚੋਂ ਬਾਹਰ ਕਢ ਲਿੱਤਾ ਗਿਆ ਸੋ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਖੜਾ ਨਹਿਰ ਦੇ ਉੱਪਰ ਕੜੀ ਮਿਹਨਤ ਕੇ ਬਾਅਦ ਯਾਨੀ ਕੱਲ੍ਹ ਸੇ ਲੱਗੇ ਹੋਏ ਤੇ ਇਸ ਮੋਟਰਸਾਈਕਲ ਕੇ ਪਿੱਛੇ ਤੋ ਇਹ ਧੰਮੂ ਮਾਤਰੇ ਸੇ ਮੋਟਰਸਾਈਕਲ ਗਿਰਾ ਹੋਤਾ ਤਕਰੀਬਨ 1 ਕਿਲੋਮੀਟਰ ਹਮ ਯਹਾਂ ਪੇ ਆ ਗਏ ਕਿਲੋਮੀਟਰ ਆਣੇ ਜੋ ਲੋਕੇਸ਼ਨ ਹਮੇਂ ਬਤਾਈ ਕਿ ਉਰਲੀ ਬਜਾਏ ਉਰਲੀ ਸੜਕ ਕੇ ਮੋਟਰਸਾਈਕਲ ਪਰਲੀ ਸੜਕ ਸੇ ਹਾਂ तो अब इसका कारण परली सेट क्या है बारे में हमें नहीं पता यह एक जांच का विषय है जिसके ऊपर पुलिस जांच कर रही है मुलजिम उनके हवाले मुलजिम से जो पूछताछ आते वो चल रही है पर मोटरसाइकिल का जो हमने था वो निकाल दिया है इसके बाद हम आप सारे मीडिया के सामने ऐलान और करना चाह रहे हैं हमारे गोताखोर ने स्ट्राइक करके स्ट्राइक का एक बार कारण सुनने सारी मीडिया स्ट्राइक का कारण ये है कि हमारे एक तो नए कार्ड अभी तक जारी नहीं है जहां पे हमारे जो गोताखोर जब हमारे घरों से निकलते हैं उनको जगह-जगह चौकों के ऊपर रोका जाता है उनकी मोटरसाइकिलें कार स्कूटर उनकी रोकी जाती है वो समय पे नहीं पहुंच पाते अगर उनको किसी की जान बचानी होती है वो जान बचाने के लिए समय पे वहां नहीं पहुंच पाते दूसरा जो कारण है हमारे जो गोताखोर है जो टीम बनी थी ये 1993 के अंदर पानीपत हरियाणा से टीम बनी थी और अभी तक 30 सालों के अंदर लगातार कंटिन्यू जी हमारी टीम काम करती आ रही है 46000 डेड बॉडीयां हमारी जो टीम है हरियाणा पंजाब दिल्ली राजस्थान के अंदर से निकाल चुकी है इसके अलावा भी हम चार राज्यों में लग जाते हैं उत्तर प्रदेश हो गया हिमाचल हो गया बिहार बंगाल इधर भी हम लोग जाते हैं काम करने के लिए पर जी जान से हम अपनी मेहनत करते हैं और इस बीच में हमारे 17 गोटा जो हैं शहीद भी हो चुके हैं इस मामले के अंदर जो हमारी चार बड़ी मांगे एक तो हमारा जो लीडर तक होता का उसको इन्होंने अरेस्ट करके अंदर कर रखा है पहली मांग हमारी उसको आ करा जाए किस सिलसिले शंकर भारद्वाज जी जो हमारे गोताखोरों के लीडर प्रधान हैं दूसरी जो हमारी सबसे बड़ी जो मांग है हमारे कोई बीपीएल कार्ड उनको किस मुद्दे में अभी उसके बारे में हमें नहीं बताया अभी गया अभी हमारे उनको काली माता मंदिर के किसी उसमें उनको अरेस्ट किया गया जबकि उनका उनसे कोई लेना देना नहीं वो सिर्फ गोताखोर के लीडर हैं वो पहले किसी टाइम पे शिवशरण के अंदर काम करते थे दे मंदिर जो कह रहे हो कालीदेव मरो होते मौजूद थे नहीं वो वहां मौजूद नहीं है कोई वीडियो साबित करा दो वहां पे मौजूद थे काली माता मंदिर में तो थे नहीं वो न पाँच को दिखा के गोताखोर समय के ऊपर अपने काम पे जा सके और जो तीसरी मांग है हमारी हमारे बीपीएल कार्ड होने चाहिए क्योंकि हमारे कोई सरकार की तरफ से बीपीएल सुविधा नहीं है जो हमारी चौथी मांग है हमारी जो शिक्षा है बच्चों की वो फ्री की जाए क्योंकि हमारा बहुत पैसा लग रहा है उनकी पढ़ाई और शिक्षा के ऊपर जो पांचवी और आखिरी हमारी मांग है हम जो तीस साल से गोताखोरी कर रहे हैं काम कर रहे हैं प्रधानमंत्री आवास योजना मिलती है मुख्यमंत्री आवास योजना मिलती है सरकार के पास बहुत सारी सरकारी जमीनें पड़ी हैं जो पड़ी-पड़ी सड़ -पड़ी हैं उनके अंदर से कोई एक ऐसा टुकड़ा हमारे को दिया जाए जिसके अंदर हम अपनी आवास योजना बसा सके गोताखोर कॉलोनी के नाम से जो लोग परिवार हैं दुखी हैं घूमते हैं ढूंढते हैं उनको एक ठिकाने में सारे गोताखोर मिल जाएं क्योंकि ये गोताखोर 30 साल से इतनी मेहनत करने के बाद भी इतनी डेड बॉडीयां निकालने के बाद ही जेवर भी आते हैं हर चीज आती है पूरी ईमानदारी से वापस लौटा रहे हैं कोई अभी तक इंक्वायरीयां कम से कम 20 से 50 इंक्वायरीयों की है, बांधते हैं गोताखोर और जेवर निकालते हैं अभी तक किसी इंक्वायरी के अंदर ये चीजें साबित नहीं हुई बहुत सी इंक्वायरीयां एसपी डी ने भी करी हैं एसएसपी रैंक पे भी हैं आईजी रैंक के ऊपर भी हुई हैं बहुत इंक्वायरी हुई है कोई प्रेस आप खड़े हो एक भी बंदा साबित कर दे के गोतागोर से कोई जेवर बरामद हुआ अभी तक अभी तक कोई जेवर बरामद नहीं हुआ है सिर्फ हमारे ऊपर ब्लेम लगे और ब्लेम लगते आ रहे हैं हम इस ब्लेम से मुक्त होना चाहते हैं हमारे को ऐसा कार्ड जारी करा जाए या तो हमें कह दे कि हम चोर हैं हम नैरो से हट जाते हैं सारा गोतागोर बिल्कुल अलग ही हो जाते हैं कोई नए गोतागोर सरकारी लगा लें अपने भाई हमें मुक्त कर दे भाई हम काम नहीं करना चाहते आला अधिकारियों ਨਾਲ ਗੱਲ ਕਰੀਏ ਜੋ ਤੁਸੀਂ ਬੀਪੀਐਲ ਕਾਰਡ ਦੀ ਗੱਲ ਕਰ हो गया बबली कुमार हो गया बब्बर हो गया ओम प्रकाश हो गया इन्होंने इस नेर को अंदर अपनी जान दी है खून दिया इनके अंदर जो गोताखोर मरे हैं हम चलो सीनियर हैं अभी तक ربنا हमारे ऊपर अपनी मेहर रखी है जो जूनियर गोताखोर है वो मरे हैं उनकी सारी मांगे लेके हम डीसी साहब के पास भी गए हैं एसएसपी साहब के पास भी गए हैं आईजी साहब तक को हमने लेटर दे रखे हैं हमारी फाइलें अब तक वहां पड़ी-पड़ी धूल फांक रही हैं जो अभी तक आगे उस पे कोई कार्रवाई या कोई इस तरह का नहीं हुआ लेकिन अब हमारी बात को सीरियस लेना मैं सारे मीडिया के सामने कह रहा हूं हमारे ਜੋ गोताख हो रहे हैं पहले स्ट्राइक पंजाब से पटियाले से करेंगे फिर पंजाब से करेंगे फिर पूरी इंडिया से करेंगे और दो बातें मेरा सादिक भाई भी कहना चाहता है इसके दिल में कोई बात है बताओ सादिक सर क्या असलामु अलैकुम मेरा तो मानना यही है जी कि जो गोताख और मर चुके हैं जो बाकी हैं सरकार उनके तरफ नहीं देख रही क्योंकि मैं जो के हमारे ऊपर वो कहता अगर तुम डेड़ बॉडीया पकड़ते हो तुम मैं डेढ़ बॉडीया का ठाकुर राजेंद्र हॉस्पिटल डलवा सरकारी हॉस्पिटल में डलवा कौन गोता तो पकड़ेगा फिर जो लोग बात है ना नहीं पहुंच पाते बहुत सारे बंदे मरते हैं अगर को तो घर बुलवांगा तो मरने के हाथ से बचेंगे इसी महीने के अंदर हमने तकरीबन कोई 30 35 डेढ़ बॉडीया निकाले हैं 30 35 डेढ़ बॉडीया दिल हमारा भी दुखता जब किसी के डेढ़ बॉडी कार्ड का पैसे मांगते हैं लेकिन सरकार रहना बदलते जा रही है घोटाफर मरते जा रहे हैं कोई इसके ऊपर कोई गौर ना सरकार किया है पिछली तू सी एम साहब नु मिले भगवान जी कौन सा सीएम नेर कौन सा मारने है सब ने मिले 3 साल हो गए मिलते मिलते सब सरकार बदलती रहती है वो कहते मेरे हाथ में नहीं है डी एस पे साहब कहते मेरे हाथ में नहीं है तो हाथ में किसके हमारे समझ में आ तक ये या कोई ऐसा कोई कारण होता होगा जब गोताखोर मर गए उनके बच्चे आज वांडे दौड़ रहे हैं हम किस है? है है। क्या कर रहे हैं है अब इंक्वायरी झूठ नहीं बोल रहे हम बूट पॉलिश कर, कर रहे हैं रोपट मरिंडे बूट पॉलिश करेंगे उनके मां-बाप उनकी जनानियां बर्तन धो रही हैं कोठियों के अंदर साफ सफाई काम कर रही हैं और कहते हैं गोताखोर लाखों रुपए लेता अगर गोताखोर लाखों रुपए होते तो के मकान में क्यों होते 30 साल से सबके पास अपने मकान अपनी कोठियां होती बढ़िया रुतबे के साथ कौन बे को किराए के मकान में रहेगा जो इतना किराए भरे रहे हैं उनके घरों तक पहुंचाई पर हमने किसी को जवाब नहीं दिया पर हमारे साथ आज ये जाती और कोई बीमारी को उठाने के त्यार नहीं सो एजन गोता जो इन्होंने अपनी मुश्किलें दा दसया इंस्पेक्टर साहब assi onna na vi gal baat karange sir jo gota khor veer inna diyan kuch mushkilan ne samne aa riyan ne inna da kehna vi jo te bakki rukkan wali ta koi gal samne to aayi nahi hagi je koi aaugi je koi gota khor sanu kahuga ਜਾਨ ਦੇ ਉੱਪਰ ਖੇਲ ਕੇ ਕਿ ਅਸੀਂ ਗੋਤਾਖੋਰਾਂ ਜੀ ਜੀ ਸਰ ਤਾਂ ਇਹਨਾਂ ਨੂੰ ਮੌਕੇ ਸਾਡੇ ਨਾਲ ਅਧਿਕਾਰੀ ਜੋ ਇਹਨਾਂ ਨੇ ਆਪਣਾ ਸੋ ਕਿਹਾ ਵੀ ਜੋ ਗੋਤਾਖੋਰ ਵੀਰਾਂ ਨੂੰ ਅਸੀਂ ਬਿਆਨ ਦਿੰਦੇ ਨੇ ਇਹਨਾਂ ਨੇ ਵੀ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੀ ਕੋਈ ਰੋਕਿਆ ਨਹੀਂ ਜਾ ਰਿਹਾ ਸੋ ਤੁਸੀਂ ਦੇਖ ਸਕਦੇ ਹੋ ਜੋ ਲਾਈਵ ਤਸਵੀਰਾਂ ਤੁਹਾਨੂੰ ਅਸੀਂ ਪਾਕੜਾ ਨਹਿਰ ਦੇ ਉੱਪਰ ਤੋਂ ਦਿਖਾ ਰਹੇ ਸਾਂ। ਸੋ ਇਹ ਲਾਈਵ ਤਸਵੀਰਾਂ निकाल ਮੋਟਰਸਾਈਕਲ गया ਲਿੱਤਾ ਗਿਆ। ਸੋ ਇਹ ਹੈਂਡ ਓਵਰ ਕਰ ਦਿੱਤਾ ਜਾਏਗਾ। ਸੋ ਜੋ ਮਲਜਮ ਹੈ ਮਲਜਮ ਵੀ ਅ ਪੁਲਿਸ ਪ੍ਰਸ਼ਾਸਨ ਦੇ ਕੋਲ ਨੇ। ਸੋ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਪੰਜਾਬ ਟੀਵੀ ਖਬਰ ਦੇ ਉੱਪਰ ਸਹਾਇਕ ਜਿੰਮੀ ਮਾਨ ਦੇ ਨਾਲ ਸ੍ਰਿੰਦਰ